मैं मान ਭਵਨਤਮਾਨ ਜੀ ਨੂੰ जी ਮੁੱਖ ਮੰਤਰੀ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਸਹੂਲਤਾ ਦੀ ਉਹ ਜਿੰਨੀ ਵੀ ਕਿਸਾਨਾਂ ਨੂੰ ਦੇਈ ਜਾਂਦੇ ਆ ਕਹਿੰਦੇ ਆ ਝਾੜ ਘਟ ਨਿਕਲਿਆ ਹੋਰ ਤਾਂ ਕਿਸੇ किसान ना ਮਰਿਆ ਨਹੀਂ ਕੋਈ ਕਿਸਾਨ ਨਾ ਹਰਿਆਣਾ 'ਚ ਨਾ ਹਿਮਾਚਲ 'ਚ ਨਾ ਮੱਧ ਪ੍ਰਦੇਸ਼ 'ਚ ਕਿਤੇ ਇਹ ਕੱਲਾ ਪੰਜਾਬ ਦੇ ਹੀ ਕਿਸਾਨ ਡੁੱਬਦਾ ਹੈਗਾ ਹੋਰ ਕੋਮਾਂ ਕਿੰਨੀਆਂ ਨੇ ਅਸੀਂ 10-10 ਢਿਹੜੀਆਂ ਕਰ ਕਰ ਅਸੀਂ ਕਿਵੇਂ ਇੱਕ ਕੰਮ ਆਪਦਾ ਟਾਈਮ ਕਰਦੇ ਆ ਤੁਸੀਂ ਕਿੰਨੋਂ 60-60 ਹਜ਼ਾਰ ਤੇ ਸਾਨੂੰ ਕੋ ਮਿਲਦਾ ਨਹੀਂਗਾ ਸਾਨੂੰ ਵੱਜਦਾ ਨਹੀਂ ਕਿਸਾਨ ਮਰ ਗਿਆ ਕਿਸਾਨ ਮਰ ਗਿਆ ਕਿਉਂ ਮਰ ਗਿਆ ਮੇਰੇ ਕੋਲੇ ਢੂਣ ਕਿੱਲਾ ਮਾਣ ਮੈਂ ਗੁਜ਼ਾਰਾ ਕਿਵੇਂ ਕਰਦਾ ਤੁਸੀਂ 70-70 ਕਿੱਲਾਂ ਵਾਲਿਆਂ ਨੂੰ ਹੁਣ ਛੇਤੀ ਕਹਿੰਦੇ ਸੀ ਮੋਦੀ ਦਾ ਉਹ ਜੀ ਸਾਡਾ ਅੜਮਾਨੀਆਂ ਅਨਮਾਨੀਆਂ ਹੁਣ ਕਣਕ ਕਿਉਂ ਲਾਉਨੇ ਉਹਦੇ ਕਿਸਾਨਾਂ ਨੂੰ ਪੁੱਛੋਗਾ ਹੁਣ ਕਿਉਂ ਕਣਕ ਲਾਉਂਦੇ ਨੇ ਉਹਦੇ 11 ਮਹੀਨੇ ਤੁਸੀਂ ਸਾਡੀਆਂ ਦਿਹਾੜੀਆਂ ਮਾਰਦੇ ਰਹੋ ਚੱਕੇ ਝੰਡੀਆਂ ਉੱਥੇ ਕੱਢ ਲੈ ਤੀਹ ਦਿਨ ਚੱਕੇ ਝੰਡੀਆਂ ਇੱਧਰ ਤੁਰ ਪੇ ਚੰਗਾ ਤੁਹਾਨੂੰ ਰੁਪਈਏ ਬਣਦੇ ਨੇ ਚੰਗਾ ਖਾਣ ਨੂੰ ਮਿਲਦਾਗਾ ਤੁਹਾਨੂੰ ਕੀ ਲੋੜਾ ਸਾਡੇ ਤੇ ਮੰਨ ਲੈ ਗੱਲ ਕਰਨ ਦੀ ਹੋਰ ਕੋਮਾਂ ਕਿੰਨੀਆਂ ਪੰਜਾਬ 'ਚ ਹੋਰ ਤਾਂ ਕੋਈ ਮਰਿਆ ਨਹੀਂ ਕੋਈ ਧਰਨਾ ਨਹੀਂ ਲਾਉਂਦਾ ਕੱਲਾ ਕਿਸਾਨ ਹੀ ਮਰਦਾਗਾ ਮਰਨ ਦੇ ਕੰਮ ਕਰ ਲੂ ਆਪਦਾ ਕੰਮ ਅਸੀਂ ਕਰਨਾ ਨਹੀਂ ਤੁਹਾਨੂੰ ਸਰਕਾਰਾਂ ਸਹੂਲਤਾਂ ਦੇਣਗੀਆਂ ਸਰਕਾਰ ਕਿੰਨਾ ਕਿਦਰ ਜਾਊ ਕਿਸਾਨ ਕਹਿੰਦਾ ਸਾਨੂੰ ਕੁਝ ਬਚਦਾ ਨਹੀਂਗਾ ਸਾਨੂੰ ਗਰੀਬ ਬੰਦਿਆਂ ਨੂੰ ਚਾਰ ਚਾਰ ਕਿੱਲੇ ਵਾਹਣ ਦੇ ਦੇਣਾ ਅਸੀਂ ਸਾਨੂੰ ਅਸੀਂ ਬਿੱਲ ਵੀ ਆਪਦਾ ਆਪਰਾਂਗੇ ਮੋਟਰਾਂ ਦਾ ਬਿੱਲ ਵੀ ਅਸੀਂ ਆਪ ਭਰਾਂਗੇ ਘਰਾਂ ਦਾ ਵੀ ਆਪ ਭਰਾਂਗੇ ਜਵਾਕਰ ਨੂੰ ਪੜ੍ਹਾਵਾਂਗੇ ਵੀ ਆਪ ਸਾਰੇ ਕੁਝ ਅਸੀਂ ਆਪ ਸਾਨੂੰ ਲੋੜ ਹੀ ਨਹੀਂ ਧਰਨੇ ਤੇ ਜਾਣਦੇ ਸੀ ਕਿਵੇਂ ਜਾਵਾਂਗੇ ਧਰਨੇ ਤੇ ਸਾਡਾ ਮਜ਼ਬੂਲੀ ਨਹੀਂ ਅਸੀਂ ਆਪਦਾ ਕੰਮ ਕਰਦੇ ਆਂ ਕਿਰਤ ਕਰਦੇ ਆਂ ਕੰਮ ਰੋਟੀ ਕਾੰਦੇ ਆਂ ਤੁਸੀਂ ਦੇਖ ਲੋ ਕਰਕੇ ਤੁਸੀਂ ਚੰਗੇ ਚਿੱਟੇ ਲੀੜੇ ਪਾਉਣੇ ਆਂ ਚੰਗੀ ਦਰੂ ਪੀਣੀ ਆਂ ਕਿ ਮੰਦਾ ਬੋਲਣਾ ਧਰਨੇ ਲਾ ਲੈ ਡੀਸੀ ਦਾ ਘਰੋਵ ਕਰ ਲਿਆ ਫਲਾਣਾ ਰੋਡ ਰੋਕ ਲਿਆ ਜੀ ਲੋਕ ਜਨਤਾ ਸਾਡੀ ਥੱਕੇ ਖਾਂਦੀ ਫਿਰਦੀ ਆ ਕਿੰਨੀਆਂ ਕੋਮਾਂ ਨੇ ਸਾਡੇ ਚ ਹਰੀ ਕਿੰਨੇ ਨੇ ਕੰਮ ਕਰਨ ਵਾਲੇ ਜੱਟ 50% ਨੇ ਜਿਹੜੇ ਦਿਹਾੜੀ ਕਰ ਰਹੇ ਨੇ ਉਹ ਤਾਂ ਕਹਿੰਦੇ ਨਹੀਂ ਵੀ ਅਸੀਂ ਮਰਦੇ ਆਂ लेके लोन लोन लेके चंगियां गड्डियां कोठियां पालिया करदा जड़ गया, मोड़न वेले झंडा झक लिया मेरे आगे ने जियां गालच पा लिया साफा फिर डेड बॉडी धर ली छाड़ के मामजा दे एक बंदे नु नौकरी दो मेंबर नु इससे कमती रह